ਜਿਹੜਾ ਆਫਿਸ ਓਪਨਿੰਗ ਕੀਤੀ ਗਈ ਹੈ ਇੱਕ ਕਹਿਣਾ ਚਾਹੁੰਦਾ ਅੱਜ ਸਰਹੰਦ ਰੋਡ ਤੇ ਜਿਹੜਾ ਚੋਣ ਦਫਤਰ ਦਾ ਅੱਜ ਉਦਘਾਟਨ ਜਿਹੜਾ ਕੀਤਾ ਹੈ ਸਾਰੇ ਕਾਂਗਰਸ ਪਾਰਟੀ ਦੇ ਪਰਿਵਾਰ ਦੇ ਮੈਂਬਰਾਂ ਨੇ ਅੱਜ ਮਿਲ ਕੇ ਇੱਥੋਂ इस कि दफ्तर ਦਫਤਰ ਚ ਉਹ ਮੈਸੇਜ ਜਾਊਗਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਬੜਾ ਜੋਸ਼ ਤੇ ਬੜੇ ਅੱਛੇ ਤਰੀਕੇ ਨਾਲ ਅੱਜ ਸਰਹੰਦ ਰੋਡ ਤੇ ਜਿਹੜਾ ਕਾਂਗਰਸ ਪਾਰਟੀ ਦਾ ਚੋਣ ਦਫਤਰ ਖੋਲਿਆ ਗਿਆ ਕਿਵੇਂ ਦੇਖ ਤੁਸੀਂ ਯੂਸ ਕਾਫੀ ਅੱਗੇ ਅੱਗੇ ਆ ਰਿਹਾ ਹੈ ਜਿੰਦਾਬਾਦ ਇਹ ਇਲੈਕਸ਼ਨ ਨੌਜਵਾਨ ਲੜਨ ਜਾ ਰਹੇ ਨੇ ਇਹ ਇਲੈਕਸ਼ਨ ਨੌਜਵਾਨਾਂ ਦੀ ਹੈ ਤੇ ਮੈਂ ਧੰਨਵਾਦ ਕਰਦਾ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਸ਼੍ਰੀ ਰਾਹੁਲ ਗਾਂਧੀ ਜੀ ਦਾ तमाम ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਤੇ ਜਿਨ੍ਹਾਂ ਨੇ ਇੱਕ ਨੌਜਵਾਨ ਨੂੰ ਐਡੇ ਵੱਡੇ ਹਲਕੇ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਇਹਨੇ ਨੌਜਵਾਨ ਤਾਂ ਮੈਂ ਕਹਿ ਰਿਹਾ ਕਿ ਆਨਲਰ ਡੀ ਇਹ ਇਲੈਕਸ਼ਨ ਹੈ ਇਹ ਨੌਜਵਾਨਾਂ ਦੀ ਇਲੈਕਸ਼ਨ ਹੈ ਕਿਸ ਨੂੰ ਟੱਕਰ ਮੰਨ ਤੁਸੀਂ ਆਪਣੀ ਨਾ ਮੇਰੇ ਪਿਤਾ ਸ਼੍ਰੀ ਬ੍ਰਹਮੇਂਦਰਾ ਜੀ ਨੇ ਕੀਤੀ ਨਾ ਕੋਈ ਇਹਦੇ ਕੋਈ ਟਕਰਾਅ ਦੀ ਗੱਲ ਨਹੀਂ ਹੈ ਇਹ ਡੈਮੋਕਰੈtic ਪ੍ਰੋਸੈਸ ਹੈ ਜਿਹਦਾ ਅੱਜ ਆਗਾਜ਼ ਹੋਇਆ ਹੈ ਡੈਮੋਕਰੈtic ਪ੍ਰੋਸੈਸ ਦੇ ਵਿੱਚ ਹਰ ਕੈਂਡੀਡੇਟ ਤੇ ਹਰ ਸਿਆਸੀ ਜਮਾਤ ਆਪਣੀ ਗੱਲ ਰੱਖਦੇ ਨੇ ਤੇ ਜਿਹੜੇ ਲੋਕਾਂ ਨੂੰ ਪਸੰਦ ਆਉਂਦੇ ਨੇ ਉਹ ਕੈਂਡੀਡੇਟ ਤੇ ਉਹ ਸਿਆਸੀ ਜਮਾਤ ਅੱਗੇ ਹੁੰਦੀ ਹੈ ਇਹ ਜੋ ਪਿਆਰ ਸਾਰੇ ਹਲਕੇ ਦੇ ਵਿੱਚ ਭਾਵੇਂ ਪਿੰਡਾਂ ਦਾ ਜੋ ਰਿਸਪਾਂਸ ਹੈ ਜੋ ਸ਼ਹਿਰ ਸ਼ਹਿਰੀ ਇਲਾਕੇ ਦਾ ਰਿਸਪਾਂਸ ਆ ਰਿਹਾ ਮੈਨੂੰ ਬੜਾ ਅੱਛਾ ਇੱਕ ਇਕ ਜਿਹਨੂੰ ਕਹਿੰਦੇ ਆ ਫੀਲ ਗੁੱਡ ਫੈਕਟਰ ਕਾਂਗਰਸ ਪਾਰਟੀ ਦੇ ਪ੍ਰਤੀ ਜੋ ਕਮ ਕਾਂਗਰਸ ਪਾਰਟੀ ਨੇ ਜੋ ਕਮ ਸਾਡੇ 9.5 ਬਡੇ ਮੁੱਖ ਮੰਤਰੀ ਸਾਹਿਬ ਚਰਨਜੀਤ ਚੰਨੀ ਜੀ ਨੇ ਜੋ ਵਿਜ਼ਨ ਪੰਜਾਬ ਨੂੰ ਦਿਖਾਇਆ ਹੈ 111 ਦਿਨਾਂ ਦੇ ਵਿੱਚ ਜੋ ਉਹਨਾਂ ਨੇ ਟ੍ਰੇਲਰ ਦਿਖਾਇਆ ਹੈ ਉਸ ਤੋਂ ਬਾਅਦ ਜੋ ਉਹਨਾਂ ਨੇ ਫੈਸਲੇ ਕੀਤੇ ਨੇ ਪੰਜਾਬ ਵਾਸਤੇ ਮੈਂ ਸਮਝਦਾ ਸੁਨਹਿਰਾ ਜਿੱਦਣ ਤੋਂ ਬਾਅਦ ਏਜੰਡੇ ਹੋਣਗੇ ਪਹਿਲੇ ਦੇ ਅਧਾਰ ਤੇ ਕਿਹੜੇ ਕੰਮ ਹੋਣਗੇ ਸਭ ਤੋਂ ਪਹਿਲਾਂ ਮੈਂ ਜਿਵੇਂ ਕਿਹਾ ਹਰ ਪਲੇਟਫਾਰਮ ਤੇ ਮੈਂ ਕਹਿ ਰਹੇ ਹਾਂ ਕਿ ਪਹਿਲਾ ਏਜੰਡਾ ਹੈ ਕਿ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਅਜੇਹਾ ਐਮ ਐਲ ਏ ਲੋਕ ਬਣਾਉਣ ਜਾ ਰਹੇ ਨੇ ਯਾਂ ਬਨਣ ਜਿਹੜੇ ਨੌਜਵਾਨਾਂ ਦੀ ਆਵਾਜ਼ ਚੱਕਣ ਕਿਉਂਕਿ ਸਭ ਤੋਂ ਵੱਡਾ ਚੈਲੰਜ ਇਸ ਟਾਈਮ ਨੌਜਵਾਨਾਂ ਦੀ ਨੌਜਵਾਨਾਂ ਨੂੰ ਸੰਭਾਲਣ ਦਾ ਹੈ ਸੋ ਜੇ ਆਵਾਜ਼ ਉੱਠੇਗੀ ਤਾਂ ਨੌਜਵਾਨਾਂ ਦੀ ਆਵਾਜ਼ ਉੱਠੇਗੀ ਕੋਈ ਜੀ ਲੱਗਦਾ ਨਹੀਂ ਜਿਹੜੇ ਅੱਜ ਸਮੂਹ ਦੇ ਬੱਚੇ-ਬੱਚੇ ਸਕੂਲੀ ਸਿੱਖਿਆ ਦੋ ਅੱਡ ਮੁੱਦੇ ਨੇ ਪਰ ਪੰਜੇ ਸਟੇਟਾਂ ਦੇ ਵਿੱਚ ਜਿੱਥੇ ਇਲੈਕਸ਼ਨਸ ਹੋਣ ਜਾ ਰਹੀਆਂ ਤੁਸੀਂ ਡੇਟਾ ਦੇਖੋ ਪੰਜੇ ਸਟੇਟਾਂ ਦੇ ਵਿੱਚ ਜਿਹੜਾ ਬੇਰੋਜ਼ਗਾਰੀ ਦਰ ਵਧਿਆ ਉਹਦੇ ਕਾਰਨ ਜੋ ਨਿਕਲ ਕੇ ਆ ਰਹੇ ਨੇ ਸਭ ਤੋਂ ਪਹਿਲਾਂ ਜਿਹੜੀ ਡੀਮੋਨਟਾਈਜ਼ੇਸ਼ਨ ਕੇਂਦਰ ਦੀ ਸਰਕਾਰ ਨੇ ਕੀਤੀ ਉਸ ਤੋਂ ਬਾਅਦ ਜਿਹੜਾ ਕੋਵਿਡ ਦਾ ਧੱਕਾ 2 ਸਾਲ ਦਾ ਧੱਕਾ کارਖਾਨੇ ਬੰਦ ਹੋ ਗਏ ਲੋਕਾਂ ਦਾ ਜਿਹੜਾ ਲਿਕুইਡਿਟੀ ਆ ਉਹ ਬੰਦ ਹੋ ਗਈ ਕਿੰਨੇ ਸਾਡੇ ਇਨਫਾਰਮਲ ਸੈਕਟਰ ਦੇ ਵਿੱਚ ਸਾਡੀਆਂ ਜੌਬਸ ਸੀਗੀਆਂ ਉਹ ਚਲੀਆਂ ਗਈਆਂ ਬੜਾ ਨੁਕਸਾਨ ਹੋਇਆ ਸੋ ਪੰਜੇ ਸਟੇਟਾਂ ਦੇ ਵਿੱਚ ਬੇਰਜ਼ਗਾਰੀ ਦਰ ਹੈ ਜਿਹੜਾ ਉਹ ਵਧਿਆ ਤੇ ਸਭ ਤੋਂ ਪਹਿਲਾਂ ਇਸ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੀ ਲੋੜ ਹੈ ਕਿਉਂਕਿ ਬੜਾ ਵੱਡਾ ਜਿਹੜਾ ਪੈਂਡੈਮਿਕ ਹੈ ਸਾਰੀ ਦੁਨੀਆ ਤੇ ਆਇਆ ਸੀਗਾ ਸਭ ਤੋਂ ਵੱਡਾ ਚੈਲੰਜ ਇਹਨੂੰ ਸੰਭਾਲਣ ਦਾ ਜਿੱਥੇ ਤੱਕ ਸਕੂਲੀ ਸਿੱਖਿਆ ਦੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਠੀਕ ਗੱਲ ਹੈ ਪਰ ਬਿਮਾਰੀ ਤੋਂ ਵੀ ਬਚਣ ਦੀ ਲੋੜ ਹੈ ਕਿਉਂਕਿ ਇੱਕ ਵਾਰ ਜੇ ਪਿੰਡਾਂ ਦੇ ਵਿੱਚ ਚਲਾ ਗਿਆ ਇਹ ਬਿਮਾਰੀ ਚਲੀ ਗਈ ਹਾਲਾਂਕਿ ਵੈਕਸੀਨ ਤੋਂ ਬਾਅਦ ਬਾਡੀਜ਼ ਬੈਟਰ ਰਿਸਪੌਂਡ ਰਿਸਪੌਂਡ ਕਰ ਰਹੀਆਂ ਨੇ ਪਰ ਜਿੰਨੀ ਜਲਦੀ ਹੋ ਸਕੇ ਸਕੂਲ ਵੀ ਖੁੱਲਨੇ ਚਾਹੀਦੇ ਤਾਂ ਜੋ ਇੱਕ ਮਾਨਸਿਕ ਤੌਰ ਤੇ ਬੱਚੇ ਅੱਛਾ ਫੀਲ ਜੀ ਉਹਦੇ ਵਿੱਚ ਮੇਰਾ ਮੈਸੇਜ ਇਹ ਹੈ ਕਿ ਪੇਰੈਂਟਸ ਨੂੰ ਖਾਸ ਤੌਰ ਤੇ ਖਿਆਲ ਰੱਖਣਾ ਪੈਣਾ ਹੈ ਕਿ ਆਪਣੇ ਬੱਚਿਆਂ ਨੂੰ ਠੀਕ ਸਿੱਖਿਆ ਕਿ ਉਹਨਾਂ ਨੂੰ ਹੋਪ ਦਿਖਾਉਣੀ ਪੈਣੀ ਹੈ ਉਮੀਦ ਦਿਖਾਉਣੀ ਪੈਣੀ ਹੈ ਵਾਦ ਤੋਂ ਵਾਦ ਕੋਸ਼ਿਸ਼ ਕਰਕੇ ਖੁੱਲੀਆਂ ਥਾਵਾਂ ਤੇ ਬਾਹਰ ਲੈ ਕੇ ਜਾਣ ਜੇ ਸਕੂਲ ਨਹੀਂ ਲੱਗ ਰਹੇ ਐਂਡ ਜਿਹੜੀ ਟੈਕਨੋਲੋਜੀ ਉਹਦੇ ਨਾਲ ਛੇਤੀ ਛੇਤੀ ਆਪਣੇ ਲਾਈਫਸਟਾਈਲ ਇਨਕੋਰਪੋਰੇਟ ਕਰਨ